ਹਮ ਦਾ ਗਰਾਉਂਡ ਬੋਏ ਹੋਈ ਅੱਜ ਗੱਸਾਈ ਆਲੀ ਕਰਨੀ ਆ ਹੋ ਰਾਹ ਨੂੰ ਖੁਜੇ ਲਾਉਣ ਲੱਗੇ ਓ ਸੱਟ ਕਰ ਲੋ ਵਾਜ ਸਪੀਕਰਾਂ ਦੀ ਮੂਸੇ ਯਾਰਾ ਬੈਕ ਪੜੇ ਆਉਣ ਲੱਗੇ ਹਉ ਪੂਵਰਾ ਦੀ ਜੋੜੀ ਇੱਕ ਰੱਖੀ ਬੈਕ ਤੇ ਕੰਬਦੇ ਦੇ ਦਿਲ ਜਦੋਂ ਮੇਸੀ ਚਾਤੇ ਕੰਨ ਲਾ ਕੇ ਸੁਣ ਤੇਰੀ ਮਫਰੇਟੀ ਨੂੰ وارو ترے ساڈے اکھا کٹے بچا بچا کٹے the name ਪੱਕੀਆਂ ਦੁੱਖ ਵਾਲੇ ਯਾਰ ਰੱਖਦਾ ਤਾਂ ਟੀ ਪਾ ਗਿਆ ਖੜੀ ਸਤੂ ਮੂਸੇ ਵਾਲੇ ਦੀ ਨਾ ਕਰੇ ਦੀ ਕਲਮੀ ਨਹੀਂ ਕਰਦੇ ਮਿੱਠੇ नहीं, जो मोरी ने ਮੋਰੀ ਦੇ ਬੜਿਆ ਜਾਂਚ ਚੱਟਖੋੜ ਅਰਜਣਾ ਵਾਲਿਆਂ ਬੜੇ ਭੜੇ ਤੱਕੇ ਸ਼ਾਇਆ ਚ ਲ ਫੁੱਪੜੇ ਭੜੇ ਤੱਕੇ ਸ਼ਾਇਆ